बहुत बहुत दिल ਗਹਿਰਾਈਆਂ ਚੋਂ ਬਹੁਤਾ ਧੰਨਵਾਦ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਜਿੰਨਾ ਤੁਸੀਂ ਚਾਹ ਕਰ ਰਹੇ ਹੋ ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰੇ ਜੀ ਆਇਆਂ ਨੂੰ ਬਹੁਤਾ ਚੱਲਿਆ ਆਇਆ ਇੱਕ ਇੱਕ ਕਦਮ प्रोफेसर सहबान मेरी बनबे मेंब्री में में टीम के एमएलए सहबान मीडिया थे साथी नमे पुराने कलाकार सहबान जिन्ना ਨਾਲ ਬਹੁਤ ਸਾਰੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸਾਰੇ मैं ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਮੈਂ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਇਆ ਇੱਥੇ ਜਿੰਦਿਆ ਚੁਕਲੀ ਕਰਨੀ ਆਇਆ ਉਹਦੇ ਲਈ ਕਦੇ ਫੇਰ ਮਨ ਚਲਾਵਾਂਗੇ ਕਿਉਂਕਿ ਇਹ ਇਹ ਵਿਦਿਆ ਦਾ ਮੰਦਰ ਹੈ ਇੱਥੇ ਆਪਾਂ ਸਿਰਫ ਉਹ ਗੱਲਾਂ ਕਰਾਂਗੇ ਜਿਹੜੀਆਂ ਪੋਜ਼ਿਟਿਵ ਹੋਣ ਇਹ ਸਟੇਜ ਤੇ ਇਹ ਹਾਲ ਜਿਹੜਾ ਹੈ ਇਹ इस ਲਈ ਨਾ ਤਾਂ ਨਮਾ ਹੈ ਨਾ ਬਿਗਾਨਾ ਮੈਂ ਬਹੁਤ ਵਾਰ ਇਸ गोल्ड मेडल जितके लेके यहां सनम कॉलेज ले बहुत मारे थे परफॉर्मेंस की फिर जदों आर्टिस्ट बनके ता बतौर आर्टिस्ट भी थे आके परफॉर्म करते रहे जदों मैं मैं उधो प्लस 1 पढ़दा सी तब मैं दोस्तों मित्रा नाल आ जांदा साल दे मैं सिर्फ परफॉर्म करता देखता सी ताऊं कि पंजाबी दा लफ्ज है कि मेरे लूरियां होंदियां सी मैं क्यों नहीं जानता इथे सो जुनून सी है जुनून जुनून तो बिना कोई भी मंजिल जड़ी है सर नहीं कीती जा सकती सो बहुत बार इतनी मैं हार के भी हैं नहीं आया मेरा नंबर कोई गलती अप्स एंड डाउंस इस जिंदगी ਦਾ हिस्सा ਹੈ ਅਪਸ ਐਂਡ ਡਾਊਨਸ ਆਰ ਪਾਰਟ ਆਫ ਲਾਈਫ ਈਵਨ ਅ ਸਟ੍ਰੇਟ ਲਾਈਨ ਆਫ ਈਸੀਜੀ ਇਸ ਕਾਲਡ ਇਟ ਜਿੱਦਾਂ ਚਰ ਆਇਆ ਕਰਦੀ ਹੈ ਉਹ ਉਹਨਾਂ ਜਿਸ ਬੰਦੇ ਦੇ ਦਿਲ ਚੱਲ ਰਹੇ ਆ ਜਦੋਂ ਸਿੱਧੀ ਹੋ ਜਾਂਦੀ ਹੈ ਉਹ ਲਕੀਰ ਡਾਕਟਰ ਕੋਲ ਲੈ ਆਉਂਦੇ ਨੇ ਸੋ ਅਪਸ ਐਂਡ ਡਾਊਨ ਜਿਹੜੇ ਨੇ ਤੁਹਾਡੀ ਜ਼ਿੰਦਗੀ 'ਚ ਬਹੁਤ पॉइंट 99.5% नंबर आए ने वो तो नाल दे स्टूडेंट नु 98.6 आ गए सुसाइड तक भी चले गए ਤੁਸੀਂ ਦੇਖ ਲਓ ਵੀ ਹਾ ਜਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੇ 99% ਲੈਣੇ ਨੇ ਪਤਾ ਵੀ ਕੀੜਾ ਪੜਨਾ ਹੈ ਅੱਜ ਕੱਲ ਤਾਂ ਬਹੁਤ ਜ਼ਿਆਦਾ मापे भी बहुत ਪਾਬੰਦੀਆਂ ਲਾਉਂਦੇ ਸੀ 80% मापे ਕਹਿੰਦੇ ਸੀ ਮੁੰਡਾ ਡਾਕਟਰ ਬਣੇ ਮੈਂ ਕਿਹਾ ਫਿਰ ਮਰੀਜ਼ ਕੌਣ ਬਣੂਗਾ 30% ਕਹਿੰਦੇ ਪਾਇਲਟ ਬਣੇ ਮੈਂ ਕਿਹਾ ਸਵਾਰੀਆਂ ਕੌਣ ਵੰਡਣਗੇ ਅੱਲੇ ਪਾਲਟੀ ਜਾਇਆ ਕਰਨਗੇ ਜਾਂ ਜਾ ਜਾ ਉਹਨੂੰ ਵੀ ਤਾਂ ਪੁੱਛ ਲੋ ਨਾ ਬੱਚੇ ਨੇ ਉਹ ਕੀ ਬਣਨਾ ਚਾਹੁੰਦਾ ਉਹਨੂੰ ਪੁੱਛੋ ਕੀ ਬਣਨਾ ਚਾਹੁੰਦਾ ਉਹਦੇ बहुत रस्ते खुल ਗਏ ਹੁਣ ਤਾਂ ਦੁਨੀਆ ਇੱਕ ਹੋ ਗਈ ਛੋਟਾ पिंड बन ਬਣ ਗਿਆ ਟੈਕਨੋਲੋਜੀ ਦੇ ਛੋਟਾ ਜਿਹਾ ਪਿੰਡ ਬਣ ਗਿਆ ਹਾਂ ਕਿਸੇ ਨੂੰ ਦੇਖ मैं ਇਹ ਨਾ ਕਹੋਗੇ ਮੈਂ ਆ ਬਣਨਾ ਆਪਣੇ ਅੰਦਰੋਂ ਪੁੱਛੋ ਤੁਸੀਂ ਕੀ ਬਣਨਾ ਆਂਡਾ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਣਾ ਜੇ ਅੰਡਾ ਬਾਹਰਲੀ फोर्स ਟੁੱਟਦਾ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਅੰਦਰਲੀ ਫੋਰਸਾਂ ਟੁੱਟਦਾ ਹੈ ਤਾਂ ਜ਼ਿੰਦਗੀ ਸ਼ੁਰੂ ਆਪਣੇ ਆਪ ਬੁੱਟੋ ਅੰਦਰ ਬਾਹਰ ਲੀਆਂ ਫੋਰਸਾਂ ਤੇ ਨਾ ਜਾਓ ਕਿ ਮੈਨੂੰ ਆਹ ਬਣਾ ਦੋ ਮੈਂ ਆਇਆ ਇਹਦੇ ਵਰਗਾ ਬਣੂੰਗਾ ਇਹਦੇ ਵਰਗਾ ਆਪਣੇ ਵਰਗਾ ਬਣੋ ਪ੍ਰਮਾਤਮਾ ਨੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਗੁਣ ਦਿੱਤਾ आलोचना छल्नी सिफो दुनिया में सबसे बड़ा रोग कि मेरे बारे में क्या कहेंगे लोग अजुड़े पा कपड़े पौने आपके वास्ते थोड़ी पौने लोग कहां दिखावण वास्ते पौने हैं जे सानू इन्नी प्यारे कपड़े ने करे करे जाके जान साहब पहले इन्ना क्यों लाउने ਸੋ ਤੁਸੀਂ ਤਾਂ ਬਹੁਤ ਵੱਡੀ ਯੂਨੀਵਰਸਿਟੀ ਦੇ ਸਟੂਡੈਂਟੋਂ ਬਹੁਤ ਕਾਬਿਲ ਪ੍ਰੋਫੈਸਰ ਸਹਿਬਾਨ ਵਿਦਵਾਨ ਤੁਹਾਨੂੰ ਪੜ੍ਹਾ ਰਹੇ ਨੇ ਅਰ ਵਿਦਿਆ ਤੋਂ ਵੱਡਾ দান ਕੋਈ ਹੋਰ ਨਹੀਂ ਹੋ ਸਕਦਾ ਤੁਹਾਡਾ ਪਲਾਟ ਚੋਰੀ ਹੋ ਸਕਦਾ ਹੈ ਤੁਹਾਡੀ ਗੱਡੀ ਐਕਸੀਡੈਂਟ टोटल लॉस हो सकती है पर ਜਿਹੜੀ ਤੁਹਾਡੇ ਕੋਲੇ ਵਿੱਧਿਆ ਹੈ ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ ਕੋਈ ਠਾਕੇ ਨਹੀਂ ਠੱਗੀ ਨਹੀਂ ਮਾਰ ਸਕਦਾ ਉਹ ਤੁਹਾਡੇ ਇੱਥੇ ਪਈ ਆ ਬਸ ਕਿਉਂਕਿ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲ ਰਹੇ ਸੀ ਕਿ ਸਾਡੀ ਯੂਥ पर એનર્ਜੀ ਬਹੁਤ ਹੈ ਜਿਹੜੇ ਜਹਾਜ਼ ਹੁੰਦੇ ਨੇ 747 787 777 ਬਹੁਤ ਵੱਡੇ ਜਹਾਜ਼ ਬੋਇੰਗ ਦੇ ایرਬਸ ਦੇ ਉਹਨਾਂ ਦੇ ਇੰਜਨਾਂ 'ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਲਗਭਗ 400 ਤੋਂ ਉੱਪਰ ਸਵਾਰੀਆਂ ਉਹਨਾਂ ਦਾ ਸਮਾਨ ਆਪਣਾ ਖੁੱਦ ਦਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੋਂ ਵੱਧ ਤੇਲ ਲੈ ਕੇ ਉਹ ਉੱਡ ਜਾਂਦੇ ਐਨੀ ਤਾਂ ਬੱਲ एक बहुत इंट्रस्टिंग ਗੱਲ ਦੱਸਾਂ ਤੁਹਾਨੂੰ ਕਿ ਜਦੋਂ ਉਹ ਜਹਾਜ਼ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਕ ਗੇਅਰ ਦੀ ਹੁੰਦਾ ਅੱਗੇ ਜਾ ਨਹੀਂ ਸਕਦਾ ਬੈਕ हो ਨਹੀਂ ਸਕਦਾ फिर एक छोटा ਜਿਹਾ ਟਰੈਕਟਰ ਆਉਂਦਾ ਉਹ ਟਰੈਕਟਰ ਉਹਨੂੰ ਐਦਾਂ ਕਰਕੇ ਸਿੱਧਾ ਕਰ ਦਿੰਦਾ ਜਹਾਜ਼ ਨੂੰ ਰਣਵੀਰ ਦਿਸਜੰਦਰ ਤੋਂ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮੱਚ ਹੁਣ ਮੈਨੂੰ ਆਪੇ ਲੈਣਾ ਤੇ ਯਕੀਨ मेरे देश ਦਾ सारा ਯੂਥ बहुत ਵੱਡੇ ਵੱਡੇ ਜਹਾਜ਼ ਆ ਤੁਹਾਡੇ ਇੰਜਨਾਂ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਕੋਈ ਲੀਡਰ ਕੋਈ ਇਹੋ ਜਿਹਾ ਵਿਦਵਾਨ ਜਿਹੜੇ ਟਰੈਕਟਰ ਬਣ ਕੇ करते हैं ਕਰ नहीं ਉਹ अपने ਮਿਲਦੇ कोई ਆਪ ਕੋਈ ਸਿੱਧੇ ਹੋਗੇ ਵਿੰਗਟੇਡੇ ਜੇ ਹੋ ਕੇ ਤਾਂ ਹੋਗੇ ਨਹੀਂ ਤਾਂ ਬਸ ਸਾਨੂੰ ਇਦੋਂ ਤਾਂ ਕੁਝ ਮਿਲਿਆ ਤਰਾਸ਼ਦੀ ਦੇਖੋ ਅਸੀਂ ਹਾਈਲਾਈਟਸ ਨੂੰ ਡਿਗਰੀ ਸਮਝੀ ਬੈਠੇ ਆਂ एक ਇੰਗਲਿਸ਼ ਦਾ ਛੋਟਾ ਜਿਹਾ टेस्ट ਹਰ ਤੀਜੀ ਬਿਲਡਿੰਗ ਤੇ ਲਿਖਿਆ ਨਿਊਜ਼ੀਲੈਂਡ ਜਾਣ ਲਈ ਬਲੋ ਆਸਟ੍ਰੇਲੀਆ ਆਲੇ ਆ ਜਾਓ ਇਧਰ ਨੂੰ ਕਨੇਡਾ ਕਿਸੇ ਨੇ ਕਿਹਾ ਕਿ ਪੰਜਾਬ ਵਿੱਚ ਰਹਿਣ ਨਹੀਂ ਮਿਲੋ ਉਹ ਮੈਂ ਕਹਿਣਾ ਪੰਜਾਬ ਤੇ ਰਹਿ ਜਾ ਪਰ ਉੱਥੇ ਜਾ ਕੇ ਦਿੱਕਤਾਂ ਆਉਂਦੀਆਂ बुलाओ जी ਵਾਪਸ ਇਹਨਾਂ ਨੂੰ ਜੇਲ੍ਹ ਚ ਚਲੇ ਗਏ ਆਪਾਂ ਆਤਾ ਕਰਕੇ ਉਹਨਾਂ ਠੀਕ ਕਰੀਏ ਵੀ ਆਪਣੇ पता ਨੂੰ ਪਛਾਣ ਲਓ ਕਿ ਤੁਸੀਂ ਕੌਣ ਹੋ ਪਤਾ ਲੱਗ की ਤੁਹਾਨੂੰ ਇੱਕ ਚਿੜੀਆ ਘਰ ਸੀਗਾ ਉਹਦੇ ਵਿੱਚ ਇੱਕ ਸ਼ੇਰ ਸੀਗਾ ਕਿਸੇ ਬਰਲੇ ਮੁਲਕ ਦੀ ਗੱਲ ਹੈ ਉਹ ਸ਼ੇਰ तो ਜਿਹੜੇ ਪ੍ਰਬੰਧਕ ਸੀ ਆਰਗੇਨਾਈਜ਼ਰ ਸੀ उस जू ਦੇ ਉਹ ਕਹਿੰਦੇ ਯਾਰ करके लोग ਲੋਕ ਟਿਕਟਾਂ भी ਨੇ देखना है ਹੀ ਦੇਖਣਾ ਹੈ ਚਾਹੇ ਇਹਨਾਂ ਫੋਟੋ ਕਰਾਉਣੀ ਹੈ ਇਹ ਡਰ ਜਾਂਦਾ ਹੈ ਉਹਨਾਂ ਨੇ ਡਿਸਕਵਰੀ ਚੈਨਲ ਵਾਲੇ ਐਕਸਪਰਟ ਬੁਲਾ ਲਏ ਲੰਡਨ ਤੋਂ ਜਾਨਵਰਾਂ ਦੇ ਐਕਸਪਰਟ ਉਹਨਾਂ ਨੇ ਸੀਸੀਟੀਵੀ ਕੈਮਰੇ ਲਾਤੇ 15 ਦਿਨ ਹਰ ਐਕਟੀਵਿਟੀ नतीज़े ਤੇ ਪਹੁੰਚੇ ਸਟੰਨਿੰਗ ਰਿਜ਼ਲਟ ਉਹ ਕਹਿੰਦੇ ਇਹਦੀ ਮਾਂ ਵੀ ਪਿੰਜਰੇ ਚ ਸੀ ਇਹ ਪੈਦਾ ਪਿੰਜਰੇ ਚ ਹੋਇਆ ਇਸ ਕਰਕੇ ਇਹਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਆ ਸ਼ੇਰ ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਆ ਕਿਉਂਕਿ ਮਾਹੌਲ ਨਹੀਂ ਮਿਲਿਆ ਉਹਨੂੰ अपने ਬਣਨ ਦਾ अपने ਸਾਥੀਆਂ ਨੂੰ ਵੱਡੇ ਵੱਡੇ ਝੋਟਿਆਂ ਨੂੰ ਗਰਦਨ ਤੋਂ ਫੜ फिर ਡੇਗਦਾ ਦੇਖਦਾ ਫਿਰ ਉਹ फिर ਪੰਜੇ ਚਲਾਉਂਦਾ ਫਿਰ तो ਬਣਦਾ ਹੁਣ ਤਾਂ ਉੱਥੇ मिली ਬਣਾਏ ਮੀਟ ਮਿਲ ਜਾਂਦਾ ਉਹਨੂੰ मैं ਹੀ ਨਹੀਂ ਮੈਂ ਕੌਣ ਆ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਵਾਰ ਸ਼ੇਰਨੀ ਦੇ ਪੇਟੋਂ ਪੈਦਾ ਹੋਣਾ ਦਾ ਮਤਲਬ ਵੀ ਸ਼ੇਰ ਨਹੀਂ ਹੁੰਦਾ ਮਾਹੌਲ ਸ਼ੇਰ ਬਣਾਉਣਾ ਸੋ ਪ੍ਰੈਕਟੀਕਲ ਜੋੜੀ ਤਾਂ ਤੁਸੀਂ ਕਰ ਹੀ ਰਹੇ ਆ ਪ੍ਰੈਕਟੀਕਲ ਅੱਜ ਮੈਂ ਬੀਸੀ ਸਾਹਿਬ ਨਾਲ ਗੱਲ ਕੀਤੀ ਸਾਰੇ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਮੈਨੂੰ ਬੜਾ ਦੁੱਖ ਹੋਇਆ ਕਿ ਚਲੋ ਕਿਸਾਨ ਤਾਂ ਕਰ ਜਾਈ ਨੇ ਕਈ ਵਾਰੀ ਇੰਡਸਟਰੀ ਵਾਲੇ ਵੀ ਕਰਦੇ ਥੱਲੇ ਆ ਜਾਂਦੇ ਨੇ ਕਈ ਪੱਲੋਂ ਤੇ ਕਾਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਾਡੀ भी ਵੀ ਕਰਜਈ ਹੈ ਮਤਲਬ ਕਰਜਈ ਵਿੱਦਿਆ ਜੋ ਕੀ ਪੜਾਂਗੇ ਆਪਾਂ ਫਿਰ ਮੈਂ ਤੁਹਾਨੂੰ ਇਹ ਗਰੰਟੀ ਦੇਣਾ ਬੜੀ ਜਲਦੀ ਪੰਜਾਬੀ ਯੂਨੀਵਰਸਿਟੀ ਦੀ ਵਿੱਦਿਆ ਜਿਹੜੀ ਹੈ ਉਹ ਕਰਜਾ ਮੁਕਤ ਹੋਣੀ ਹੈ ਕਿਸੇ ਨੂੰ ਪੈਸੇ ਕਰਕੇ ਪੈਸੇ ਦੀ ਘਾਟ ਕਰਕੇ ਉਚੇਰੀ ਸਿੱਖਿਆ ਤੋਂ ਬਾਂਝਾ ਨਹੀਂ ਰਹਿਣਾ ਪਊਗਾ ਹਰ ਆਪਾਂ ਸਿਰਫ ਪਹਿਲਾਂ ਸਕੂਲ ਦੀਆਂ ਕੰਧਾਂ ਤੇ ਲਿਖੀ ਦੇਖਦੇ ਸੀ ਬਿੱਬੀਆ ਮਨੁੱਖ ਦਾ ਇੱਦਾਂ ਹੀ ਰਹਿ ਗਿਆ ਉਹ ਤੁਹਾਨੂੰ ਲਿਖ ਲਾਇਆ ਸਕੂਲ ਖਾਲੀ ਪੈ ਨੇ ਟੀਚਰਾਂ ਤੋਂ ਉਹ ਸਕੂਲ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਆ ਉਹ ਭਰੀ ਪਈ ਐ ਟੀਚਰਾਂ ਨਾਲ ਉਹ ਕਹਿੰਦੇ ਸਾਨੂੰ ਰੱਖ ਲੋ ਕਹਿੰਦਾ ਜੀ ਕੋਈ ਟੈਂਕੀ ਤੇ ਰੋ ਹੁਣ ਅੰਤ ਲੀ ਲਾਹਾਂਗੇ ਪਿਆਰ ਨਾਲ ਰਹਾਂਗੇ ਆਪਣੀ ਧੀਆ ਵਰਲਡ क्लास ਕੀਤਾ ਜਾਊਗਾ ਮੈਂ ਜਦੋਂ 7ਵੀਂ ਕਲਾਸ ਪੜ੍ਹਦਾ ਸੀ ਮੇਰੇ ਡੈਡੀ ਸਾਇੰਸ ਮਾਸਟਰ ਸੀ ਉਸ ਸਕੂਲ ਦੇ ਵਿੱਚ ਮੈਂ ਜਾਂਦਾ ਸੀ ਟੋਲਾਵਾਲ ਪਿੰਡ ਹੈ ਮੇਰੇ ਪਿੰਡ ਤੋਂ 3 ਕਿਲੋਮੀਟਰ ਸਾਈਕਲ ਤੇ ਜਾਂਦੇ ਸੀ ਨਾਲ ਹੀ ਉਹਨਾਂ ਦੇ ਨਾਲ ਵਾਪਸ ਆਉਂਦੇ ਸੀ हाउस ਟੈਸਟ ਜਲਿਆ ਫੀਸ ਮਾਫੀ ਦੀ ਅਰਜੀ ਲਿਖੋ ਫੀਸ ਮਾਫੀ ਦੀ ਅਰਜੀ ਕੀ ਹੁੰਦੀ ਹੈ ਸੇਵਾ ਵਿਖੇ શ્રીમાન ਮੁਖ ਵਿਦਿਆਪਕ ਸਰਕਾਰੀ ਬੈਂਡ ਸਕੂਲ ਲਾਣਾ ਸ਼੍ਰੀਮਾਨ ਜੀ ਮੇਰਾ ਨਾਮ ਆ ਹੈ ਮੈਂ ਪੜ੍ਹਾਈ ਵਿੱਚ ਬਹੁਤ ਸ਼ਾਹ ਹਾਂ 6ਵੇਂ ਕਲਾਸ ਚੋਂ मैं ਫਸਟ ਆਇ ਸੀ 7ਵੇਂ ਚੋਂ ਨਾ ਫਸਟ ਆਉਂਗਾ ਪਰ ਸਾਡੇ ਘਰ ਤੇ ਆਰਥਿਕ ਹਾਲਤ ਬਹੁਤ असी ਤੇ ਨਾ ਬੈਠ ਪਾਈ तो स्कूल ਉਹ ਸਕੂਲ नहीं दे तो ਦੇ ਸਕਦਾ ਉਸਮਾਓ ਸਕੂਲ ਦੀ ਫੀਸ ਦੇਣ ਤੋਂ ਅਸਮਰਥ ਹਾਂ ਕਿਰਪਾ ਕਰਕੇ ਮੇਰੀ ਪੂਰੀ ਦੀ ਪੂਰੀ ਫੀਸ ਮਾਫ ਕੀਤੀ ਜਾ ਬਿਜਾ ਕ ਕਰ ਰੋ ਰੋ ਰਣਾ ਇਹ ਤਾਂ ਮੈਂ ਲਿਖਤਾ ਦਿੱਤੀ ਮੈਨੂੰ 9.5 ਨੰਬਰ ਵੀ ਆ ਕੇ ਦੱਸ ਚੋ ਨਾਲ ਵੈਰੀ ਵੈਰੀ ਗੁੱਡ ਵੀ ਲਿਖਿਆ ਨਾਲ ਮੈਡਮ ਨੇ ਦੂਜਾ ਨ ਵੀ ਕਿਹਾ ਆਏ ਹੁੰਦੀ ਆ ਜੀ ਆ ਦੇਖੋ ਪਰ ਮੈਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੋ ਰਹੀ ਸੀ ਮੈਂ ਕਿਹ ਡੈਡੀ ਨੂੰ ਉੱਚਾ ਜਾਂਦੇ ਸੀ ਸਾਈਕਲ ਤੇ ਜਾ ਰਹੀ ਸੀ ਮੈਂ मैं ਕਿਹਾ ਜੀ ਤੂੰ ਸਾਨੂੰ ਕਿਉਂ ਪੜਾਉਂਦੇ ਹੋ ਕਹਿੰਦੇ ਤਾਂ ਕਿ ਉਸ ਤੋਂ ਹੀ ਤੁਹਾਨੂੰ ਤੁਹਾਨੂੰ ਆਪ ਕਲਾਵੇ ਦੁਨੀਆ ਦੀ ਸਮਝ ਆਵੇ ਹੈਨਾ ਹੱਥ ਤੇ ਝੂਠ ਦਾ ਤੁਹਾਨੂੰ ਫਰਕ ਪਤਾ ਲੱਗੇ ਮੈਂ ਕਿਹਾ ਜੇ ਮੈਂ ਕਹਾਂ ਕਿ ਤੂੰ ਸਾਨੂੰ ਝੂਠ ਪੜਾ ਰਿਹਾ ਹੋ ਕਹਿੰਦੇ ਕਿ ਮੈਂ ਉਹ ਕਾਪੀ ਕੱਢੀ ਮੈਂ ਰੈਡ ਦਿਨ ਤੇ ਆਪੜੋ ਜਿਹਾ पहली ਗੱਲ ਤਾਂ ਇਹ ਅਰਜੀ ਮੈਂ ਤੁਹਾਨੂੰ ਲਿਖ ਰਿਹਾ ਐਡਮਿਟ ਤਾਂ ਤੁਸੀਂ ਹੋ ਤੇ ਵਿੱਚ ਮੈਂ ਕਹੀ ਜਾਂਦਾ ਚ ਬੜਾ ਸੀ ਹੈ ਇਹ ਜੂ ਭਾਈ ਤੇ ਨੰਬਰ 2 ਤੇ ਤੁਸੀਂ ਕਹਿੰਦਾ ਤਿੰਨ ਭੈਣ ਭਾਈਆਂ ਮੈਂ ਕਹਿੰਦਾ ਨਹੀਂ ਛੋਟੀ ਭੈਣ ਹੈ ਇੱਕ ਤੇ ਤੀਜਾ ਕਿੱਥੇ ਕਿਹੜਾ ਭੈਣ ਭਾਈ ਹੈ ਤੇ ਮੇਰੇ ਡੈਡੀ ਜੀ ਨੇ ਕਿਹਾ ਕਿ ਇਹਨਾਂ ਮੇਰੇ ਮੂੰਹੋਂ ਨਿਕਲ ਗਿਆ ਇਹ ਸੁਤੇਸਵਾਹ ਮੈਂ मैं ਕਿ कि ਜਹ ਪੈਨ ਆ आ गया ਅਸੀਂ ਅਰਜ਼ੀਆਂ ਬਦਲ ਸਕਦੇ ਹੁਈਏ ਇਹ यह ਰਹਿਣਗੀਆਂ ਤਾਂ ਇਹੀ ਪਰ ਇਹ ਪੋਜ਼ਿਟਿਵ ਦੇਣਾ ਰਹਿਣ ਗਿਆ ਕਿ ਮੇਰੇ ਮੇਰੇ ਪਿਤਾ ਜੀ ਗਰੀਬ ने फीस नहीं ਭਰ सकते ਮੈਨੂੰ ਕਹਿੰਦਾ ਮੈਨੂੰ ਮਾਫ ਕਰ ਦੋ ਮੇਰੀ ਫੀਸ ਆਧਾਰ ਕਰ ਦੋ ਮੈਂ ਵਾਦਾ ਕਰਦਾ ਮੈਂ ਚਾਚੂ ਬਣ ਕੇ ਮੈਂ ਡੀਸੀ ਲਾ ਕੇ ਅਫਸਰ ਬਣ ਕੇ ਬਿਆਸ ਮੇਰੇ ਤੇ ਇਸ ਫੀਸ ਜਰੀਏ ਤਨ ਨੂੰ माफिया ਮਾਫੀ ਮੰਗਣ ਸਕਾਤ ਨਹੀਂ ਜੁਰਮਾਨਾ ਮਾਫੀ ਇਸ ਵੱਡੇ ਹੋ ਕੇ ਕਹੀ ਜਾਂਦੀ ਆ ਕਰ ਜੁਰਮਾਨਾ ਬੀਬੀ ਜੀ ਬਿੱਲੀ ਮਾਫੀ ਸਾ ਮਾਫੀ ਮੰਗਣ ਸਕਾਤੀਆਂ ਇਹ ਨਹੀਂ ਹੋਗਾ ਕਿਉਂਕਿ ਉਸਦੇ ਜਿਹੜਾ ਦਿਮਾਗ ਹੈ ਉਹ ਕੋਰੇ ਕਾਗਜ਼ ਵਰਗਾ ਹੁੰਦਾ ਜੋ ਮਰਜ਼ੀ ਲਿਖ ਲੋ ਲਿਖਿਆ ਜਾਂਦਾ ਜੀ ਬਗਲਾਪੋਰੀ ਚ ਤੰਗ ਨਹੀਂ ਕਰਨਾ ਹੈ ਖੁਦ ਇੱਕ ਕਮੇਟੀ ਚਰ ਦਾ ਬੇਟਾ ਇੱਕ ਹੋਰ ਫੈਸਲਾ फैसला ਕਰਿਆ ਦਿੱਲੀ ਦੇ ਵਿੱਚ ਵੀ ਇਹ ਫੈਸਲਾ ਲਾਗੂ ਹੈ ਕਿ ਜਿਹੜੇ ਪੰਜਾਬ ਦੇ ਸਕੂਲਾਂ ਦੇ ਕਾਲਜਾਂ ਦੇ ਟੀਚਰ ਨੇ ਪ੍ਰੋਫੈਸਰ ਨੇ ਉਹਨਾਂ ਤੋਂ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ ਬੋਤਾਂ नौजवान ਮੁੰਡੇ हायर ਕਰ ਲਾਂਗੇ ਟ੍ਰੇਨਿੰਗ ਦੇ ਦਾਂਗੇ ਜੰਗੜਨਾ ਕਰਨੀ ਹੈ है ਕਰਨਾ ਹੈ ਹਾਇਰ ਕਰ ਲਾਂਗੇ ਟ੍ਰੇਨਿੰਗਾਂ ਦੇ ਦਾਂਗੇ ਇੱਥੇ ਕੀ ਹੁੰਦਾ ਹੁਣ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਲੈ ਲੈਂਦੇ ਨੇ ਸੋ ਜੇ ਟੀਚਰਾਂ ਨੂੰ ਆਪਣੇ ਫਿਊਚਰ ਦੀ ਚਿੰਤਾ ਰਹੂਗੀ ਜਿਹਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਤਾਂ ਫਿਰ ਉਹ ਆਪਣੇ ਬੱਚਿਆਂ सो ਬ੍ਰੇਨ ਡ੍ਰੇਨ हो ਰਿਹਾ ਨਾਰ ਇੱਕ एक बच्चा ਲੱਖ ਰੁਪਇਆ ਲੈ ਕੇ ਜਾਂਦਾ ਦੋ ਸਾਲਾਂ ਬਾਅਦ ਉਹਦਾ ਪਰਿਵਾਰ ਖਾਲੀ ਕਰ ਲਿਆ ਇਸ ਤਰ੍ਹਾਂ ਅੰਜਾ ਉਹਨਾਂ ਨੂੰ ਵੀ कि ਕਰਾਂਗੇ ਕਿ ਆਜੋ ਆਪ ਆਪਣਾ ਘਰ ਠੀਕ ਕਰ ਰਹੇ ਆਂ ਆਜੋ ਆਪ ਆਪਣੇ ਘਰ ਨੂੰ ਠੀਕ ਕਰਿਏ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਰਵੀ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਵਰਨ ਧਰਤੀ ਹੈ ਪੀਰਾਂ ਫਕੀਰਾਂ ਸ਼ਾਇਰਾਂ ਦੀ ਧਰਤੀ ਹੈ ਕਿ ਤੱਕ ਦੀ ਨਾ ਪਛੜ और किसी खित्ते च या जातपातां च इदे च नहीं पैणा पार्लियामेंट ਦੇ ਵਿੱਚ ਮੈਂ ਬੋਲਿਆ ਸੀ ਕਿ لمبے ਸਫ਼ਰ ਕੋ ਮੀਲੋਂ ਵਿੱਚ ਵੰਡ ਮਾਟਿਏ لمبے ਸਫ਼ਰ ਕੋ ਮੀਲੋਂ ਵਿੱਚ ਮਤ ਵੰਡਿਏ ਕੌਮ ਕੋ ਕਬੀਲੋਂ एक बहता दरिया है मेरा भारत देश इसको नदियों और झीलों में मत बांटिए ਦੇਸ਼ ਵਾਸਤੇ ਕੰਮ ਕਰਨਾ ਪੰਜਾਬ ਤਾਂ ਬੈਸੀ ਸਮਾਉਂ ਸਿੰਘ ਨੇ ਲਿਖਾਇਆ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਪਰ ਬਦਕਿਸਮਤੀ ਨਾਲ ਪਿਛਲੇ ਕਈ ਸਾਲਾਂ ਤੋਂ ਉਸ ਨਗ ਦੀ ਚਮਕ ਜਿਹੜੀ ਫਿੱਕੀ ਪੈ ਗਈ ਸੀ ਉਸ ਨਗ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ने ਖਾਸ ਤੌਰ ਤੇ ਯੂਥ ਨੇ ਇਕੱਠੇ ਹੋ ਕੇ ਉਸ ਨਗ गोरे इथे आके थोड़े ना फोटो उठवायचं आहे मेरी ये इच्छा आहे बहुत बहुत धन्यवाद खूप खूप धन्यवाद सारेज काय प्रशंसा